ਹਾਂਜੀ ਸਤਿ ਸ਼੍ਰੀ जी मैं थोड़ा अपना ਆਪਣਾ ਗਰੇਂਦਰ ਕਹਿ ਰਹਾ ਤੇ ਨਾਲੇ ਆਪਣਾ ਵੀਰ ਬੰਚਪੁੱਲਾ ਸਤਿ ਸ਼੍ਰੀ ਅਕਾਲ ਜੀ ਤੇ ਇਹ ਵੀਰ ਨੇ ਨਵਾਂ ਚੈਨਲ ਬਣਾਇਆ ਆ ਵਲੌਗ ਸ਼ੂਟ ਕਰਨ ਵਾਸਤੇ ਤੇ ਇਹ ਵੀਰ ਬਲੌਗ ਸ਼ੂਟ ਬਹੁਤ ਵਧੀਆ ਕਰਦਾ ਆ ਤੇ ਇਹਦੇ ਸਪੋਰਟ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚੈਨਲ ਦਾ ਲਿੰਕ